ਸਤਿ ਸ੍ਰੀ ਅਕਾਲ ਜੀ ਅੱਜ ਮੈਂ ਲਾਈਵ ਹੋਇਆ ਇਹ ਗੱਲ ਕਰਨ ਬਾਰੇ ਜੋ ਕੱਲ ਇੱਕ ਬਿਆਨ ਆਇਆ ਐਸਜੀਪੀਸੀ ਦੇ ਪ੍ਰਧਾਨ ਦਾ ਇੱਕ ਤਾਂ ਉਹਨੇ ਕਿਹਾ ਕਿ ਆਮ ਆਦਮੀ ਪਾਰਟੀ ਨੇ ਫੁਲਕਾ ਜੀ ਦੀ ਕਦਰ ਨਹੀਂ ਕੀਤੀ ਤੇ ਫੁਲਕਾ ਨੂੰ ਪਾਰਟੀ ਚੋਂ ਕੱਢਿਆ ਤੇ ਦੂਜਾ ਉਹਨਾਂ ਨੇ ਜੋ ਕਿਹਾ ਕਿ ਪੰਜਾਬ ਦਾ ਮੁੱਖ ਮੰਤਰੀ ਸਿਰਫ ਸਿੱਖੀ ਹੋਣਾ ਚਾਹੀਦਾ ਇਨ੍ਹਾਂ ਦੋਨਾਂ ਮੁੱਦਿਆਂ ਦੇ ਉੱਤੇ ਆਪਾਂ ਅੱਜ ਗੱਲ ਕਰਾਂਗੇ ਇਸ ਬਾਰੇ ਮੈਂ ਇਹ ਹੁਣ ਤੁਹਾਡੇ ਨਾਲ ਇਹ ਸੰਜਿਆ ਕਰ ਰਿਹਾ ਆਪਣੇ ਵਿਚਾਰ ਪਹਿਲੀ ਗੱਲ ਜੋ ਉਹਨਾਂ ਨੇ ਕਿਹਾ ਕਿ ਆਵਾਜ਼ੀ ਪਾਰਟੀ ਨੇ ਹੋਰਾਂ ਤਿਲ ਹੋਰਾਂ ਲੀਡਰਾਂ ਦਾ ਵੀ ਨਾਮ ਲਿਆ ਪਰ ਜੋ ਮੇਰਾ ਨਾਮ ਲਿਆ ਕਿ ਫੁਲਕਾ ਦੀ ਕਦਰ ਨਹੀਂ ਕੀਤੀ ਅੱਛਾ ਮੈਂ ਜਿਹੜਾ ਇਹ ਇੱਕ ਗੱਲ ਕੱਸਣੀ ਚਾਹੁੰਦਾ ਕਿ ਇਹ ਹੁਣ ਮੁੱਦਾ ਇਹ ਮਤਲਬ ਤੇ ਮੈਂ ਦੇਖੋ ਇਹ ਇਲੈਕਸ਼ਨ ਜਿਵੇਂ ਪਾਸੇ ਹੋਇਆ ਬੈਠਾ ਮੈਂ ਬਿਲਕੁਲ ਕਿਸੇ ਕਿਸੇ ਤਰ੍ਹਾਂ ਦਾ ਹਿੱਸਾ नहीं ਲੈ ਰਿਆ ਪਰ ਮੇਰਾ ਨਾਮ ਲੈ ਕੇ ਕੋਈ ਪਾਰਟੀ ਵਰਤੇ ਔਰ ਖਾਸ ਕਰਕੇ ਕਾਲੀ ਦਲ ਵਰਤੇ ਇਸ ਕਰਕੇ ਮੈਨੂੰ ਇਹ ਇਸ ਟਾਈਮ ਕਲੈਰੀਫਾਈ ਕਰਨਾ ਪੈ ਰਿਹਾ ਇਸ ਜੋ ਸਚਾਈਆ ਉਹ ਅੱਗੇ ਬਾਹਰ ਦਸਨੀ ਦਸਨੀ ਪੈ ਰਹੀ ਹੈ ਦੇਖੋ ਆਮ ਆਜ਼ਮੀ ਪਾਰਟੀ ਨੇ ਮੈਨੂੰ मैं खुद ਆਮ ਆਦਮੀ ਪਾਰਟੀ ਤੋਂ ਅਸਤੀਫਾ ਦਿੱਤਾ और ਅਤੇ ਤੁਹਾਨੂੰ ਯਾਦ ਕਰਾ ਦਿਆਂ ਕਿ ਅਸਤੀਫਾ ਵੀ ਕਿਸ ਕਰਕੇ ਦਿੱਤਾ। ਕਿਉਂਕਿ ਉਦੋਂ ਸੱਜਣ ਕੁਮਾਰ ਦਾ ਕੇਸ ਸੁਣਵਾਈ ਦੇ ਉੱਤੇ ਆ ਗਿਆ ਸੀ। ਹਾਈ ਕੋਰਟ ਦੇ ਵਿੱਚ ਸੁਣਵਾਈ ਸ਼ੁਰੂ ਹੋ ਗਈ ਸੀ। ਮੇਰੇ ਕੋਲੇ ਉਦੋਂ ਲੀਡਰ ਆਫ ਆਪੋਜ਼ਿਸ਼ਨ ਸੀ ਮੰਤਰੀ ਦਾ ਅਹੁਦਾ ਸੀ। ਮੈਂ ਉਦੋਂ ਬਾਰ ਕਾਉਂਸਲ ਨੂੰ ਕਿਹਾ ਕਿ ਮੈਨੂੰ ਇਹ ਕੇਸ ਕਰਨ ਦੀ ਇਜਾਜ਼ਤ ਦਿੱਤੀ ਕੋਟ ਵਿੱਚ ਵੀ ਐ ਜੇ ਵਕੀਲ ਪੇਸ਼ ਨਹੀਂ ਹੋ ਸਕਦੇ ਬਾਰ ਕਾਉਂਸਲ ਨੇ ਮੈਨੂੰ ਮਨਾ ਕਰਤਾ ਉਸ ਟਾਈਮ ਦੇ ਉੱਤੇ ਇਹ ਹੁਣ ਮੇਰੇ ਕੋਲੇ ਸਿਰਫ ਇਹ ਚੁਆਇਸ ਰਹੀ ਸੀ ਜਾਂ ਤਾਂ ਮੈਂ ਆਪਣਾ ਲੀਡਰ ਆਫ اپੋਜੀਸ਼ਨ ਮੰਤਰੀ ਦਾ ਅਹੁਦਾ ਬਣਾਈ ਰੱਖਦਾ ਉੱਥੇ ਕੰਟੀਨਿਊ ਕਰਦਾ ਤਾਂ ਫਿਰ ਮੈਂ ਕਿਨੂੰ ਕੇਸ ਛੱਡਣਾ ਪੈਂਦਾ ਜਾਂ ਫਿਰ ਮੈਂ ਇਸ ਨੂੰ ਛੱਡ ਕੇ ਆ ਕੇ जो सिर्फ मेरे थे ही सी, थे। ते ਹੀ ਨਿਰਪਰਸੀ ਜਿਸ ਨੂੰ 34 35 ਸਾਲ ਤੋਂ ਮੈਂ ਹੀ ਕਰਦੇ ਆਂ ਔਰ ਮੇਰੇ ਇਲਾਵਾ ਕੋਈ ਹੋਰ ਹੈ ਨਹੀਂ ਸੀ ਜਿਸ ਨੂੰ ਕਰਨ ਵਾਸਤੇ ਤੇ ਉਹ ਵੱਦਾ ਜਿਹਦੇ ਵਿੱਚ ਜਿਹੜਾ ਇਤਿਹਾਸ ਵਿੱਚ ਜਾਣਾ ਦੇਖੋ ਮੈਂ ਮੇਰੀ ਜੋ ਜਮੀਰ ਨੇ ਮੈਨੂੰ ਇਹ ਕਿਹਾ ਕਿ ਮੈਂ ਆਪਣੀ ਸਾਰੀ ਜ਼ਿੰਦਗੀ ਭਰ ਦੀ ਕਮਾਈ ਜੋ 84 ਦੇ ਕੇਸਾਂ ਵਿੱਚ ਮੈਂ ਲਾਈ ਆ ਮੈਂ ਉਹਨੂੰ ਛੱਡ ਨਹੀਂ ਸਕਦਾ ਮੈਂ ਇਸ ਉਹ ਸੱਜਣ ਕੁਮਾਰ ਦੇ ਕੇਸ ਨੂੰ ਲੜਿਆ ਔਰ ਵੈਗਰੂ ਦੇ ਐਸੀ ਮੇਰ ਹੋਈ ਤੇ ਸਾਰੀਆਂ ਸੰਗਤਾਂ ਦੇ ਅਸ਼ੀਰਵਾਦ ਦੇ ਨਾਲ ਉਹ ਸੱਜਣ ਕੁਮਾਰ ਨੂੰ ਮਰ ਕਾਇਤੀ ਸਜ਼ਾ ਹੋਈ ਅੱਜ 3 ਸਾਲ ਤੋਂ ਉੱਪਰ ਹੋ ਗਏ ਅੱਜ ਜੇਲ੍ਹ ਚ ਬੈਠਾ ਦੇਖੋ ਸਿੱਖ ਕੌਮ ਦਾ ਨਾਮ ਸਾਰੀ ਦੁਨੀਆ ਚ ਕਿੰਨਾ ਉੱਚਾ ਚੁੱਕਿਆ ਗਿਆ ਇਹ ਇਤਿਹਾਸ ਲਿਖਿਆ ਗਿਆ ਕਿ ਅਸੀਂ ਜੋ ਆਪਣਨ ਸਾਨੂੰ ਜੋ ਸਾਡੇ ਤੇ ਜ਼ੁਲਮ ਕਰਨ ਵਾਲੇ ਸੀ ਉਹਨਾਂ ਨੂੰ ਬਖਸ਼ ਦੇਣੀ ਅਸੀਂ ਭੁੱਲਦੇ ਨਹੀਂ ਤੇ ਇਹ ਅੱਜ ਜੋ ਜਿੱਤ ਇਹ ਹਾਸਲ ਹੋਈ ਇਹ ਮੇਰੇ ਵਾਸਤੇ ਬਹੁਤ ਵੱਡੀ ਚੀਜ਼ ਸੀ ਤੇ ਮੈਂ ਉਹਦੇ ਕਰਕੇ ਜੋ ਆਮ ਆਜ਼ਮੀ ਪਾਰਟੀ ਛੱਡੀ ਤੇ ਉਸ ਕਰਕੇ ਮੈਂ ਉਹਦੇ ਮਲਕੀ ਆਪਣੀ ਮੈਂ ਜੋ ਮੇਰਾ ਪੋਲੀਟੀਕਲ ਕੈਰੀਅਰ ਸੀ ਮੇਰਾ ਸਿਆਸੀ ਕੈਰੀਅਰ ਉਸ ਨੂੰ ਮੈਂ ਛੱਡ ਕੇ ਉਹਨੂੰ ਦਾ ਚਲਾ ਕੇ ਮੈਂ ਇਹ ਤਜੀਦ ਦਿੱਤੀ ਕਿ ਮੈਂ ਕੌਮ ਦਾ ਏਡਾ ਵੱਡਾ ਮੁਰਦਾ ਸਿਰਫ ਜੋ ਮੇਰੇ ਤੇ ਹੀ ਨਿਰਭਰ ਆ ਜੋ ਮੈਂ ਹੀ ਕਰ ਸਕਦਾ ਹੁਰਕ ਮੇਰੇ ਇਲਾਵਾ ਕੋਈ ਨਹੀਂ ਕਰ ਸਕਦਾ मैं उस वास्ते आया पर ਇਸ ਨੂੰ कोई ਕੋਈ ਗਲਤ कोई ਕੋਈ जी ਜੀ ਇਹਨਾਂ ने कड़ता ਨੇ ने ਪਾਰਟੀ ਨੇ ਕਦਰ ਨਹੀਂ ने ਪਾਰਟੀ ਨੇ ਇਹ ਨਹੀਂ ਕੀਤਾ ਦੇਖੋ ਇਹ ਕਲਾਕਾਰ ਤਾਂ ਤੁਸੀਂ ਆਪਣੀਆਂ ਲੜਾਈਆਂ ਲੜੋ ਆਪਣੀਆਂ ਲੜਾਈਆਂ ਲੜੋ ਬਈ ਮੈਨੂੰ ਕਿਉਂ ਕਢੀਸ ਤੇ ਉਹ ਮੈਂ ਅੱਜ ਇਲੈਕਸ਼ਨ ਦੇ ਵਿੱਚ ਪਾਰਟਿਸਪੇਟ ਨਹੀਂ ਕਰ ਰਿਹਾ ਮੈਂ ਕਿਸੇ ਦੇ ਫੇਵਰ ਨਹੀਂ ਕਰ ਰਿਹਾ ਕਿਸੇ ਨੂੰ ਆਪੋਜ਼ ਨਹੀਂ ਕਰ ਰਿਹਾ ਤੇ ਮੈਨੂੰ ਕਿਉਂ ਤੁਸੀਂ ਕਢੀਸ ਰਹੇ ਹੋ ਦੇਖੋ ਜੇ थोड़ी देर ਸਿਆਸਤ रहा ਉਹਦੋਂ ਜੋ ਕੰਮ ਕੀਤੇ ਉਹਦੀਆਂ ਗੱਲਾਂ ਕਰ ਲਉ ਨਾ ਜੋ ਮੈਂ 스마트 ਕਲਾਸਰੂਮ ਦਾ ਨਵਾਂ ਪ੍ਰੋਜੈਕਟ ਸ਼ੁਰੂ ਕੀਤਾ ਬਿਲਕੁਲ ਨਵਾਂ ਪ੍ਰੋਜੈਕਟ 스마트 ਕਲਾਸਰੂਮ ਦਾ ਉਹ ਐਨਆਰਆਈਸ ਦੇ ਨੂੰ ਕਾਲ ਦੇ ਕੇ ਉਹਨਾਂ ਉਹਨਾਂ ਦੇ ਰਾਹੀਂ ਹਜ਼ਾਰਾਂ ਸਕੂਲਾਂ 'ਚ ਲਗਾਤੇ ਅੱਜ ਉਹਦਾ ਨਤੀਜਾ ਇਹ ਹੋਇਆ ਕਿ ਪੰਜਾਬ ਦੇ ਸਕੂਲ ਇੰਡੀਆ ਚੌਂਕ ਦੇ ਉੱਤੇ ਆ ਗਏ ਜੋ ਮੈਂ ਮੋਬਾਈਲ ਬਿਲਕੁਲ नवे ਐਮਐਲਏ ਪਹਿਲੀ ਵਾਰ ਦੇ ਐਮਐਲਏ ਜਿਨ੍ਹਾਂ ਨੇ ਪਹਿਲਾਂ ਕਦੇ ਵਿਧਾਨ ਸਭਾ ਦੇਖੀ ਤੱਕ ਨਹੀਂ ਸੀ ਉਹਨਾਂ ਐਮਐਲਏ ਨੂੰ ਪਹਿਲੇ ਸੈਸ਼ਨ ਦੇ ਵਿੱਚ करवा करवा के ਕੇ ने बहुत ਬਹੁਤ ਘੱਟ ਟਾਈਮ मैं ਮੈਂ 3-3 ਮਿੰਟ ਦਾ ਟਾਈਮ सारे ਐਮਐਲਏ ਨੂੰ ਦਿੱਕੇ 2:00 ਵਜੇ ਤੱਕ ਬੈਠ ਕੇ ਉਹਨਾਂ ਨਾਲ ਤਿਆਰੀ ਕਰਵਾ ਕਰਵਾ ਕੇ ਅਗਲੇ ਦਿਨ ਇਹ ਜੋ ਕਾਂਗਰਸ ਦੇ ਤਣਾੜ ਸੀ ਭੱਟੇ-ਭੱਟੇ ਉਹ ਘੰਟਾ-ਘੰਟਾ ਬੋਲੇ ਇਹਨਾਂ ਨੇ 3-3 ਮਿੰਟ ਦੇ और दखाता ਇਹਨਾਂ ਨੇ ਉਹਦੀ ਗੱਲ ਕਰ ਲੋ ਉਹਨਾਂ ਚੀਜ਼ਾਂ गल करो ਕਰੋ क्यों ਕਿਉਂ ਕਢੀਸਦੇ ਹੋ ਤੁਸੀਂ ਆਪਣੀ ਪੋਲਿਟਿਕਸ ਦੇ ਵਿੱਚ ਕਿ ਜੀ ਕਦਰ ਨਹੀਂ ਪਾਈ ਇਹਨੂੰ ਪਾਰਟੀ ਜੋ ਕਰਦਾ ਹੈ ਕਰਦਾਤ ਦੇਖੋ ਮੈਂ ਇਸੇ ਕਰਕੇ ਅੱਜ ਇਹ ਚੀਜ਼ ਕਲੈਰੀਫਾਈ ਕਰਨਾ ਆ ਰਿਹਾ ਕਿ ਮੇਰਾ ਨਾਮ ਕੋਈ ਪਾਰਟੀ ਨਾਲ ਵਰਤਿਓ ਖਾਸ ਕਰਕੇ ਅਕਾਲੀ ਦਲ ਦਾ ਬਿਲਕੁਲ ਹੀ ਨਹੀਂ ਅਕਾਲੀ ਦਲ ਚੋਅ ਇਹ ਕਰ ਰਿਹਾ ਦੂਜਾ ਜਿਹੜਾ ਮੁੱਦਾ ਜਿਹੜਾ ਮੈਂ ਤੁਹਾਨੂੰ ਕਹਿ ਰਿਹਾ ਕਿ ਜੋ ਇਹਨੇ ਅੱਜ ਕੀ ਇਹ ਸਿੱਖ ਮੁੱਖ ਮੰਤਰੀ ਹੋਵੇ ਪੰਜਾਬ ਦਾ ਅੱਛਾ ਮੈਂ ਜਿਹੜਾ ਧਾਮੀ ਜੀ ਨੂੰ ਜਿਹੜਾ ਇਜਾਜ਼ਤ ਕਰਾ ਦਿਆਂ ਆ 22 ਸੰਪਰਨਵਾ ਜੱਥੇ ਅਕਾਲ ਤਖਤ ਸਾਹਿਬ ਨੂੰ ਚਿੱਠੀ ਲਿਖੀ ਸੀ ਜਦੋਂ ਕਾਂਗਰਸ ਨੇ ਨਵਾਂ ਮੁੱਖ ਮੰਤਰੀ ਬਣਾਉਣਾ ਸੀ ਅੰਬਿਕਾ ਸੋਨੀ ਨੇ ਉਦੋਂ ਸਟੈਂਡ ਲੈ ਲਿਆ ਅੰਬਿਕਾ ਸੋਨੀ ਨੇ ਕਿਹਾ ਕਿ ਮੈਂ ਮੁੱਖ ਮੰਤਰੀ ਨਹੀਂ ਬਣਾਣਾ ਪੰਜਾਬ ਦਾ ਮੁੱਖ ਮੰਤਰੀ ਸਿੱਖ ਹੋਣਾ ਚਾਹੀਦਾ ਜਦੋਂ ਅੰਬਿਕਾ ਸੋਨੀ ਨੇ ਸਟੈਂਡ ਲੈ ਲਿਆ ਕਾਂਗਰਸ ਨੇ ਇਹ ਇਹ ਉਹਦੇ ਬਿਜੇ ਕਹਾ ਕਿ ਸਿਰਫ ਸਿੱਖ मुख्यमंत्री ਮੰਤਰੀ ਬਣਾਵਾਂਗੇ ਉਦੋਂ ਕਾਲੀ ਗੱਲ ਨੇ ਰੋਡ ਸ਼ੁਰੂ ਹੋ ਗਿਆ ਅਕਾਲੀ ਦਲ ਰੋਡ ਸ਼ੁਰੂ ਹੋ ਗਿਆ ਇਸ ਤੇ ਜਿੱਥੇ ਦਾ ਅਕਾਲ ਤਖਸ ਨੇ ਕਹਿ ਦਿੱਤਾ ਕਿ ਕੋਈ ਫਰਕ ਨਹੀਂ ਪੈਂਦਾ ਚਾਹੇ ਹਿੰਦੂ ਹੋਵੇ ਚਾਹੇ ਸਿੱਖ ਹੋਵੇ ਮਤਲਬ ਕਿ ਦੇਖੋ ਕਮਾਲ ਹੈ ਇਹ ਕਿੱਥੋਂ ਤੱਕ ਇਹ ਕੌਮ ਨੂੰ ਵਰਤਦੇ ਆ ਕਿੱਥੋਂ ਤੱਕ ਇਹ ਸਿੱਖ ਕੌਮ ਨੂੰ ਵਰਤਦੇ ਆ ਆਪਣੇ ਆਪਣੀ ਵੋਟਾਂ ਜੱਥੇਰ ਅਕਾਲਤਖ तक सब तो कहता मैं 22 ਸਤੰਬਰ 2021 ਦੀ ਗੱਲ ਆ 22 ਸਤੰਬਰ 2021 ਨੂੰ ਜੱਥੇਰ ਅਕਾਲਤਖ ਸਭ ਨੇ ਚਿੱਠੀ ਲਿਖੀ ਵੀ ਇਹ ਜੋ ਤੁਸੀਂ ਕਹਿ ਤੁਹਾਡਾ ਕੋਈ ਮਤਲ ਨਹੀਂ ਇਹਦੇ ਤੇ ਬਿਆਨ ਦੇਣ ਤਾਂ ਤੁਸੀਂ ਬਿਲਕੁਲ ਇਹ ਗਲਤ ਕੰਮ ਕਰ ਰਹੇ ਹੋ ਅਕਾਲੀ ਦਲ ਦੇ ਹੱਥ ਚ ਖੇਡ ਰਹੇ ਹੋ ਤਾਂ ਬਾਦਲ ਨੂੰ ਪੁੱਛੋ ਜੇਕਰ ਸਾਨੂੰ ਕਿਤੇ ਤੁਹਾਨੂੰ ਕੋਈ ਇਤਰਾਜ ਨਹੀਂ ਤਾਂ ਬਾਦਲ ਨੂੰ ਪੁੱਛੋ ਕਿ ਫਿਰ ਪੰਜਾਬੀ ਸੂਬਾ ਉਦੋਂ ਉਹਨੇ ਕਿਹਾ ਸੀ ਕਿਉਂਕਿ ਸਿੱਖ ਹੀ ਮੁੱਖ ਮੰਤਰੀ ਹੋਏਗਾ ਤੇ ਹੁਣ ਅੱਜ ਤੁਸੀਂ ਕਹਿ ਰਹੇ ਹੋ ਚਾਰ ਹਿੰਦੂ ਵੋਟਾਂ ਦੇ ਵਾਸਤੇ ਕਿ ਸਿੱਖਾਂ ਨੇ ਆਪਣਾ ਹੱਕ ਛੱਡਤਾ ਉਹ ਮੈਂ ਚਿੱਠੀ ਉਦੋਂ ਅਕਾਲ ਤਖਤ ਦੇ ਜਥੇਦਾਰ ਸਾਹਿਬ ਨੂੰ ਕਹੀ ਸੀ ਤਦ ਉਹਨੇ ਕਿਹਾ ਸੀ ਤੁਸੀਂ ਆਪਣਾ ਇਹ ਜਿਹੜਾ ਬਿਆਨ ਹੈ ਇਹਨੂੰ ਵਾਪਸ ਲਓ ਤੇ ਸਿੱਖਾਂ ਦੇ ਹੱਕ ਨਾ ਮਾਰੋ ਦੇਖੋ ਮੈਂ ਤੁਹਾਨੂੰ ਅੱਜ ਹੋਰ ਦੱਸਾਂ ਪੰਜਾਬ ਦੇ ਵਿੱਚ 노 ਡਾਊਟ ਕਿ ਹਿੰਦੂ ਸਿੱਖਾਂ ਦਾ ਕੋਈ तो ਕਿਸੇ ਹਿੰਦੂ ਨੂੰ ਕੋਈ ਧਰਾਇ ਨਹੀਂ ਕਿ ਸਿੱਖ ਮੁੱਖ ਮੰਤਰੀ ਹੋਵੇ ਕਿਸੇ ਨੂੰ ਧਰਾਇ ਨਹੀਂ ਪਰ ਅਕਾਲੀ ਦਲ ਵਰਤਣਾ ਚਾਹੁੰਦਾ ਕਿਵੇਂ ਕਿਵੇਂ ਕੱਢ ਕੇ ਵਰਤਣਾ ਚਾਹੁੰਦਾ ਅੱਜ ਹੁਣੇ ਧਾਮੀ ਜੀ ਸ਼ੁਰੂ ਹੋ ਗਈ ਇਸੇ हो ਤੇ ਕਿ ਸਿੱਖ ਮੁੱਖ ਮੰਤਰੀ ਮੁੱਖ ਮੰਤਰੀ ਹੋਵੇ ਅੱਜੋਂ ਤੋਂ ਸ਼ੁਰੂ ਹੋ ਕੇ ਪਹਿਲਾ ਜੱਥੇ ਤੁਸੀਂ ਫੇਰ ਇਹ ਵੋਟਾਂ ਦੇ ਵਾਸਤੇ ਮੁੱਦੇ ਨੂੰ ਵਰਤਣ ਲੱਗੇ ਦੇਖੋ ਇਸ 'ਚ ਕੋਈ ਸ਼ੱਕ ਵਾਲੀ ਗੱਲ ਪਹਿਲਾਂ ਜਥੇਹ ਅਕਾਲ ਤਖਸ ਨੂੰ ਕਹੋ ਆਪਣਾ ਬਿਆਨ ਵਾਪਸ ਲਵੇ ਇਹ ਮੁੱਦੇ ਨੂੰ ਇਸ ਤਰੀਕੇ ਨਾਲ ਨਾ ਵਰਤੋ ਜਥੇਹ ਅਕਾਲ ਤਖਸ ਸਾਹਿਬ ਨੂੰ ਕਹੋ ਕਿ ਉਹ ਆਪਣਾ ਬਿਆਨ ਵਾਪਸ ਲੈ ਜੀਚੋ ਨੇ ਕਿਹਾ ਕੋਈ ਫਰਕ ਨਹੀਂ ਪੈਂਦਾ ਚਾਹੇ ਹਿੰਦੂ ਹੋਵੇ ਚਾਹੇ ਸਿੱਖ ਹੋਵੇ ਇਹ ਮੁੱਦੇ ਨੂੰ ਇਸ ਤਰ੍ਹਾਂ ਕਰਕੇ ਕਾਲੀ ਦਲ ਨੇ ਸਿੱਖ ਪੰਥ ਨੂੰ ਵਰਤਿਆ ਹੁਣ ਤੱਕ ਜਦੋਂ ਇਹ ਕਾਂਗਰਸ ਨੇ ਸਟੈਂਡ ਲੈ ਲਿਆ ਕਿ ਸਿੱਖ ਮੁੱਖ ਮੰਤਰੀ ਹੋਵੇ ਜਦੋਂ ਇਹ ਕੇਜਰੀਵਾਲ उदो ਕਾਲੀਦਰ ਨੇ ਸਟੈਂਡ ਲੈ ਲਿਆ ਚਾਹੀ ਸਿੱਖੋ ਚਾਹੀਦੋ ਅੱਜ ਹੁਣ ਫੇਰ शुरू करता ਕਰਤਾ ਕਿ ਸਿਰਫ इस तरह करके ਇਸ ਤਰ੍ਹਾਂ ਕਰਕੇ ਤੁਸੀਂ ਇਹ ਪੰਜਾਬ ਦੇ ਨਾਲ ਖਲਵਾੜ ਨਾ ਕਰੋ ਮੈਂ ਇਹ ਐਚੀਪੀ ਦੇ ਪ੍ਰਧਾਨ ਤਾਂ ਮੈਂ ਜੀ ਨੂੰ ਇਹ ਚਿੱਠੀ ਵੀ ਲਿਖੀ ਅੱਜ ਕਿ ਤੁਸੀਂ ਇਹ ਇਸ ਤਰ੍ਹਾਂ ਖਲਵਾੜਦਾ ਕਰੋ ਤੁਸੀਂ ਪਹਿਲਾਂ ਅਕਾਲ ਤਖਤ ਸਾਹਿਬ ਦੇ ਜਥੇਦਾਰ ਸਾਹਿਬ ਨੂੰ ਕਹੋ ਕਿ ਆਪਣਾ ਬਿਆਨ ਇਸੇ ਕਹਾਈ ਹੱਕਾ ਬਿਲਕੁਲ ਕੋਈ ਇਹਨੂੰ ਡਿਨਾਈ ਨਹੀਂ ਕਰਦਾ ਕਾਂਗਰਸ ਨੇ ਡੋਸ ਕਰਤਾ ਕੇਜਰੀਵਾਲ ਜੀ ਨੇ ਕਹਿਤਾ ਤੁਸੀਂ ਅੱਜ ਕੀ ਕਿਣੋਈ ਗੱਲ ਕੀ ਕਹਿ ਰਹੇ ਹੋ ਤੁਸੀਂ ਕੀ ਕਹਿ ਰਹੇ ਹੋ ਸਾਰੇ ਇਸ ਕੱਲ ਨੂੰ ਮੰਨਦੇ ਆ ਕੋਈ ਨਹੀਂ ਨੂੰ ਮਨਾ ਕਰਦਾ ਸਿਰਫ ਸਿਰਫ ਆਪਣੇ ਪੋਲੀਟੀਕਲ ਫਾਇਦੇ ਵਾਸਤੇ ਕਾਲੀ ਦਲ ਨੂੰ ਪੋਲੀਟੀਕਲ ਫਾਇਦਾ ਦੇਣ ਵਾਸਤੇ ਐ ਜੀ ਪੀ ਸੀ ਅਰਗੇ ਸੰਸਦਾਂ ਨੂੰ ਵਰਤਿਆ ਜਾਵੇ ਦੇਖੋ ਇਸ ਵਾਸਤੇ ਮੈਂ ਅੱਜ ਤੁਹਾਡੇ ਨਾਲ बिल्कुल ਕਿਸੇ ਤਰੀਕੇ ਨਾਲ ਪਾਰਟਿਸਪੇਟ ਨਹੀਂ ਸਿੱਖਿਆ ਰਿਹਾ ਪਰ ਜਦੋਂ ਮੇਰਾ ਨਾਮ ਕਢੀਆ ਗਿਆ ਤਾਂ ਉਦੋਂ ਮੈਨੂੰ ਆਪਣੇ ਵਿਚਾਰ ਦੇਣ ਵਾਸਤੇ ਆਉਣਾ ਪਿਆ ਮੇਰੀ ਇਹ ਬੇਨਤੀ ਆ ਸਾਰਿਆਂ ਨੂੰ ਕਿ ਪੰਜਾਬ ਨੇ ਬਥੇਰੇ ਦੁੱਖ ਚੇਲੇ ਆ ਤੁਸੀਂ ਪੰਜਾਬ ਦੇ ਬਾਰੇ ਸਾਰੇ ਸੋਚਣ ਨਾ ਕਿ ਆਪਣੀਆਂ ਇਹ ਚਹੀਜੀ ਚਰਾ ਜੀਆਂ ਚੀਪ ਹਰਕਤਾਂ ਵਰਤ ਕੇ ਇਹ ਵੋਟਾਂ ਦੇ ਵਾਸਤੇ ਵਰਤੀਆਂ ਜਾਣ ਬਹੁਤ ਬਹੁਤ ਸ਼ੁਕਰੀਆ ਮਿਹਰਬਾਨੀ ਵੈਰੂ ਜੀ